आम आदमी पार्टी के नेशनल कन्वीनर दिल्ली ਕੇ के माननीय मुख्यमंत्री अरविंद केजरीवाल जी आम आदमी पार्टी पंजाब के प्रधान भगवंत मान जी विरोधी दल के नेता हरपाल जीमा जी आम आदमी पार्टी पंजाब पॉलिटिकल अफेयर्स इंचार्ज जनरल सिंह जी आप सबका और समुची आम आदमी पार्टी आज के इस प्रोग्राम में बहुत-बहुत स्वागत बहुत-बहुत वेलकम जी आएं आओ सारी ਮੇ में आज इस प्रोग्राम को देख रहे पंजाब के कोने-कोने में आज इस प्रोग्राम को देख रहे हर एक पंजाबी को मेरी प्यार भरी सत श्री अकाल मेरा प्रणाम मेरी नमस्ते आजाद भारत के इतिहास में शायद पहली बार कि एक पार्टी का सीएम चेहरा कौन हो ये जनता जा रहा चुना गया लोगों की राय तुम्हारी से चुना गया आज से एक हफ्ता पहले माननीय अरविंद केजरीवाल जी ने एक फोन नंबर जारी करके पंजाब के तीन करोड़ पंजाबियों से उनकी राय मांगी थी आपको कहा था कि आप बताएं कि आपका अगला मुख्यमंत्री कौन होना चाहिए आम आदमी पार्टी का सीएम चेहरा कौन होना चाहिए बेशुमार कॉल्स बेशुमार व्हाट्सएप मैसेजेस एसएमएस हमें आए मुझे बताते हुए बेहद खुशी है कि 21 लाख से भी ज्यादा लोग इस मुहिम से जुड़े और उन्होंने अपनी राय हम सबके सामने रखी अब मैं और समय नहीं लूंगा जिस घड़ी का ਹਰ पंजाबी ਕੋ इंतजार था बड़ी बेसब्री से इंतजार था अब वो घड़ी आ गई है ਕੇ आम आदमी पार्टी ਕੇ नेशनल कन्वीनर दिल्ली के मुख्यमंत्री करोड़ों पंजाबियों की दिलों की धड़कन हरमन प्यारे अरविंद केजरीवाल जी से अनुरोध करूंगा कि वो आए मंच पे मौजूद पंजाब आम आदमी पार्टी के प्रधान सरदार भगवंत मान जी लीडर ऑफ अपोजिशन हरपाल चीमा जी हमारे पंजाब के प्रभारी सरदार जनरल सिंह जी सह प्रभारी राघव चड्ढा जी यहां पे आए हुए सभी आम आदमी पार्टी के कार्यकर्ता सभी मीडिया के साथी और आज मीडिया के जरिए पूरे देश भर में और पंजाब के कोने-कोने में जो भी लोग यह कार्यक्रम देख रहे हैं सब लोगों को मेरा नमस्कार सबको मेरा सत श्री आज पंजाब के लिए एक ऐतिहासिक दिन है कई मायनों में ऐतिहासिक दिन है पंजाब में आम आदमी पार्टी का सीएम चेहरा कौन होना चाहिए इसका हर पंजाबी को हर पंजाब के व्यक्ति को बड़ी बेसब्री से इंतजार है कई महीनों से लोग मैं जहां भी जाता था एक ही प्रश्न पूछते थे जी दूला कौन है आम आदमी पार्टी का सीएम चेहरा कौन है तो मैं सबको यही कहता था सब्र रखो सब्र का फल मीठा होता है आपको हम ऐसा चेहरा देंगे जिस पे हर पंजाबी को गर्व होगा तो आज वो घड़ी आ गई है उसका ऐलान करने की हमने सीएम चेहरा ढूंढने के लिए एक अलग प्रक्रिया की पंजाब के अंदर हमने देखा कि दूसरी रवायती पार्टियां जो हैं कोई अपने बेटे को सीएम चेहरा बना देते हैं कोई अपने बहू को बना देता है कोई अपने घर के आदमी को बना देता भगवंत मान जी मेरे छोटे भाई हैं मैं अगर खुद भगवंत मान जी का नाम डिक्लेअर कर देता तो कहते केजरीवाल ने अपने भाई को बना दिया केजरीवाल ने भाई भतीजावाद करा है जैसे दूसरी पार्टियां करती है वैसे केजरी वाले कह रहा तो हमने कहा नहीं ऐसे नहीं करेंगे हम पंजाब के तीन करोड़ लोगों से पूछेंगे कि आप बताओ कि पंजाब का सीएम चेहरा कौन होना चाहिए तो पिछले हफ्ते हम लोगों ने एक फोन नंबर जारी किया और हमने कहा आप कॉलिंग कर सकते हो आप व्हाट्सएप मैसेज भेज सकते हो आप एसएमएस भेज सकते हो तो हमारे पास 21 लाख 59437 में रिस्पोंस आए <coughs> लगभग 21 लाख 59437 लोगों ने अपने रिस्पोंस दिए तो एक चीज तो सारे सर्वे भी ये दिखा रहे हैं और माहौल भी ये बता रहा है कि आम आदमी पार्टी की सरकार बनने जा रही है तो जो सीएम चेहरा अब ऐलान होगा वो एक तरह से पंजाब का अगला सीएम बनने जा रहा है तो पंजाब के लोगों ने अपना अगला सीएम किसे चुना है ये जो 21 लाख 59 हजार वोट आए जो लोगों ने अपने रिस्पांस दिए उसमें कई लोगों ने मेरा नाम डाल दिया मैंने शुरू में, में ही कह तो उन वोट्स को हमने इनवैलिड डिक्लेअर कर दिया जिसने कहा भाई अरविंद केजरीवाल उसको हमने साइड कर दिया उन सारे वोट्स को जो बचे उसमें 93.3% लोगों ने सरदार भगवंत का नाम लिया <खुँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँँ> दो मिनट बस दो मिनट 93.3% लोगों ने सरदार भगवंत मान का नाम लिया दूसरे नंबर पे नवजोत सिंह सिद्धू थे उनको 3.6% वोट मिले तो आज आम आदमी पार्टी की तरफ से पंजाब के अगले सीएम और आम आदमी पार्टी का सीएम चेहरा औपचारिक रूप से ਸਰਦਾਰ ਭਗਵੰਤ ਮਾਨ ਕੋ ਡਿਕਲੇਅਰ ਕਰਤੇ ਹੋਏ Let's <laughs> go. एक एक बहुत ही इमोशनल एक बहुत ही इमोशनल लम्हा पूरी आम आदमी पार्टी के लिए पूरे पंजाब के लिए <laughs> मैं अपने बड़े वीर वड़े वीर भगवत पाल साहब को दिलो बधाइयां दंदा हां मेनी कांग्रेचुलेशंस मान साहब और अज मैं गल खुल के कह सकता कि पंजाब दी आन मान ते शान साडा भगवंत मान पंजाब दा अगला सीएम साडा भगवंत मान साडा सीएम भगवंत मान अब मैं मान साहब की जिंदगी से जुड़े कुछ दिलचस्प पहलू कुछ यादगार लम्हे एक वीडियो के जरिए आपके सामने पेश करना चाहूंगा मैं वीडियो टीम से रिक्वेस्ट करूंगा कि आप उस वीडियो को प्लीज प्ले करें ओम कर विच खूब मिलन लोक दा गान ओसे प्यार ਜਿਲ੍ਸਾ ਸੰਦੂਰ ਦੇ ਪਿੰਡ ਸਤੋਜ ਦੇ ਇੱਕ ਆਮ ਜਿਹੇ ਪਰਿਵਾਰ ਵਿੱਚ ਤਾਰਾ ਤੁਬਰ 1973 ਨੂੰ ਮਾਤਾ ਹਰਵਾਲ ਕੋ ਅਤੇ ਪਿਤਾ ਮਾਸਟਰ ਰਹੀਂਦਰ ਸਿੰਘ ਦੇ ਘਰ ਨੇ ਇੱਕ ਕਲਾਕਾਰ ਇੱਕ ਵਿਅਕਤੀ ਜਿਨ੍ਹਾਂ ਨੂੰ ਲੋਕਾਂ ਦੇ ਪਿਆਰ ਨੇ ਸਿਖਣਾ ਤੱਕ ਪਹੁੰਚਾਇਆ ਅੱਜ ਉਹਨਾਂ ਦਾ ਕਾਰਜ ਉੱਪਰ ਰਹਿ ਨੇ ਸੱਤਾਂ ਦੇ ਗਲਿਆਰੇ ਵਿੱਚ ਬਣ ਕੇ ਲੋਕਾਂ ਗਿਆ ਵਾ ਭਗਵਾਨ ਤੁਮਾ ਲੋਕਾਂ ਦੇ ਮੁੱਦਿਆਂ ਦੇ ਆਧਾਰਿਤ ਰਹੀ ਹੈ ਆਪਣੀ ਮਿਹਨਤ ਦੇ ਦਮ ਤੇ ਕਲਾਕਾਰੀ ਦੇ ਮਹਨਸ਼ੂਰ ਸ਼ੋਰ ਫਸਾ ਕਰਨ ਵਾਲੇ ਭਗਵਾਨ ਜੀ ਬਟੌਰ ਕਲਾਕਾਰ ਵੀ ਲੋਕਾਂ ਦੇ ਮੁੱਦੇ ਚੁੱਕਦੇ ਰਹੇ ਸਨ ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ ਚਿਹਰੇ ਤੇ ਮੁਸਕਾਨ ਲੈ ਕੇ ਹੁਣ ਬਲਿਦ ਕੋ ਵਰਤਮਾਨ ਦਾ ਬੱਚਾ ਮਾਰਵੇ ਦੇ ਕਿਸੇ ਵੀ ਆਮ ਕੰਮ ਦੇ ਬੱਚੇ ਦਾ ਸੋਟ ਬਿਲ ਨਹੀਂ ਗਲੀਆਂ ਵਿੱਚ ਖੇਡ ਕੇ ਬੀਤਿਆ ਸੀ ਉਹ ਕਾਫਲੇ ਲੋਗਾ ਇੱਕ ਕਿਸਰਾਂ ਦੇ ਖੇਤਾਂ ਵਿੱਚ ਉੱਠ ਰਹੀਆਂ ਅੰਗ ਦੀਆਂ ਲੱਤਾਂ ਗਲੇਰੀ ਨਾਲ ਵਧੌਣ ਵਿੱਚ ਲੱਗ ਰਹੇ ਇਹ ਭਗਵੰਤ ਮਾਨ ਬਚਪਨ ਤੋਂ ਹਿੰਕਿਸੇ ਦਾ ਬੁਰਾ ਹੁੰਦਾ ਨਹੀਂ ਸੀ ਚੱ ਸਕਦੇ ਆਪਣਾ ਕੰਮ ਭਾਵੇਂ ਵਿੱਚ ਰਹਿ ਜਾਣ ਪਰ ਜੇਕਰ ਕਿਸੇ ਨੂੰ ਮਦਦ ਦਿ ਲੋਗਾ ਤਾਂ ਭਗਵੰਤ ਮਾਨ ਭੱਜ ਕੇ ਉਸ ਨਾਲ ਘੜਦੇ ਰਹੇਗੇ ભગવંત માન શરૂ કોહી મહેનત કરન તો પિછે નીસી હટને કદી પેદલ કે કદી સાયકલ તે અપને વિન્ડો 7 કિલોમીટર ટુ ઇતિહાસિક ચીમા મંડી દે સરકારી સ્કૂલ મે પઢ જande ફિર વાપસ આકે ઘર કા કામ ભી કરતે થી સ્કૂલ ની ભણાઈ પૂરી કર તો બાદ ભગવંત માન ને સુનાહ શહેર દે શહીર ઉદમ સિંહ કોલેજ મે કોમર્સ વિષય ની ભણાઈ શુરુ કી થી જિસ તરહ અલગ અલગ વિષયા તે હોન વાલીયા ભાષણ સ્પર્ધામાં વ્યાયન નાટક અતિ ડિબેટ આદી મેં ਬਈ ਬਦਿਆਨਤੀ ਅੰਤਰਰਾਸ਼ਟਰੀ ਪੱਧਰ ਤੇ ਨਾ ਕੇਵਲ ਐਜ਼ ਐਨ ਆਰਟਿਸਟ ਨੇ ਆਪਣਾ ਨਿਸ਼ਾਨ ਰਾਇ ਸਗੋ ਉਹਨੇ ਇੱਕ ਪਰਫੈਕਸ਼ਨ ਦੇ ਤੌਰ ਤੇ ਦਿਖਾਇਆ। ਆਪਕੇ ਪਿਆਰ ਮੇਰੇ ਬਹੁਤ ਵਧੀਆ ਲੱਗਦਾ। ਇਹ ਲੋਕ ਸੀ ਸਾਧੰਦੇ ਨੇ ਕਿਸੇ ਮੈਨੂੰ ਬਹੁਤ ਮਾਣ ਆ ਮੇਰਾ ਬੱਚਾ ਇਸੇ ਤਰ੍ਹਾਂ ਕੰਮ ਕਰਦਾ ਰਹੇ, ਮਾਨ ਜਾਂਦਾ ਭਗਵੰਤ ਨਾਲ ਮੇਰਾ ਰਿਸ਼ਤਾ 25-30 ਹੈ ਕਿਉਂਕਿ ਭਗਵੰਤਮਾਨ ਦਾ ਨਾਮ ਹੈ ਨੂੰ ਇੱਕ ਕੁਐਸਚਨ ਕਰੋ ਦਾ ਦਾ ਭਗਵੰਤਮਾਨ ਹੁੰਦਾ ਹੈ ਕਿ ਮੇਰਾ ਭਰਾ ਕਿਸੇ ਦੇ ਕੰਮ ਆ ਰਿਹਾ ਹੈ ਕਿ ਆ ਰਿਹਾ ਹੈ ਇਹ ਹੀ ਪਿਆਰ ਹੈ ਜਿਹੜਾ ਹੈਗਾ ਉਹਦੇ ਵਿੱਚ ਮੈਂ ਬੰਦੇ ਦੇ ਵਿੱਚ ਅਹੰਕਾਰ ਨਹੀਂ ਦੇਖਿਆ ਹਮੇਸ਼ਾ ਹੀ ਸ਼ਾਇਦਾ ਲਾਓਗੇ ਧਰਤੀ ਦੇ ਨਾਲ ਜੁੜਿਆ ਹੋਇਆ ਬੰਦਾ ਕਈ ਵਾਰ ਸੋਚਦੇ ਨਹੀਂ ਇਹ ਖੇਤੀ ਸ਼ਬਦੀਆਂ ਨੂੰ ਬਹੁਤ ਟਾਈਮ ਵੀ ਇਹ ਫਸਲਾ ਵਾਲੇ ਗੱਪਾਂ ਚੱਲ ਰਹੀਆਂ ਨੇ ਤੁਸੀਂ ਆਲੋ ਵਿੱਚ ਸਪੌਟ ਪਿੰਡ ਚ ਅਸੀਂ ਘਟੋ ਘਟ 50 60 ਕਿੱਲੇ ਸਿੱਧੀ ਵਿਜਾਈ ਦੇ ਬਾਈ ਦੇ ਸੁਝਾਅ ਦੇਣ ਤੇ ਕੀਤੀ ਜਦੋਂ ਵੀ ਜੇ ਹੁੰਦਾ ਉਹ ਆਪ ਹੀ ਅੰਦਰੋਂ ਆਪਣੇ ਆਪ ਨੂੰ ਮੁੜ ਕੇ ਰੀਚਾਰਜ ਕਰ ਲੈਂਦਾ ਸਮਾਂ ਆ ਗਿਆ ਪੰਜਾਬ ਨੂੰ ਲੋੜ ਹੈ ਜਸਟੀਸ ਦੀ ਨਾ ਪੰਜਾਬ ਨੂੰ ਲੋੜ ਹੈ ਪਾਕੀਆਂ ਬਦਲ ਦੀ ਨਾ ਪੰਜਾਬ ਨੂੰ ਲੋੜ ਹੈ ਲੀਡਰ ਪੰਜਾਬ ਨੂੰ ਲੋੜ ਹੈ ਸਿਸਟਮ ਦੀ ਨਾਉਂ ਤੇ ਸ਼ਰਤ ਸਭ ਕੁਝ ਹੁੰਦੇ ਹੋਏ ਵੀ ਸੀ ਪਰ ਕਿਤੇ ਨਾ ਕਿਤੇ ਦਿਲ ਰੁਚ ਕਰ ਸਕੀ ਦੇ ਪੰਜਾਬ ਦਾ ਭਲਾ ਬਿਨਾਂ ਸੱਤਾ ਵਿੱਚ ਆਏ ਸਿਆਸੀ ਪਾਰਟੀਆਂ ਨਾਲ ਭਗਵਾਨ ਇਮਾਨਦਾਰ ਦਿਲ ਕਰੇ ਮਿਲੇ ਹੀ ਨਹੀਂ ਸੀ ਹਾਂ ਇੱਕ ਵਿਅਕਤੀ ਸੀ ਜਿਸ ਦੇ ਇਨਕਲਾਬੀ ਕੰਮਾਂ ਤੋਂ ਭਗਵਾਨ ਖਾਸੇ ਪ੍ਰਭਾਵਿਤ ਸਨ ਉਹ ਸੀ ਅਰਵਿੰਦ ਕੇਜਰੀਵਾ ਜਦੋਂ ਕੋਈ ਮੰਨਦੀ ਕਾਲ ਮੰਨਦੀ ਕਾਜੀ ਨੂੰ ਕਮੇਟਰੀ ਨੇ ਅਰਵਿੰਦ ਕੇਜਰੀ ਦਾ ਨਾਮ ਲੋੜਾ ਤਾਂ ਇਹ ਤਾਂ ਦੁਹਾਗਾ ਵਿਚਾਰ ਇੱਕੋ ਜਿਹਾ ਹੈ جے جی جی با ایماندار تے سچ ماں لوکل دی پاہم چلنے سیکھو تھئی پر ہم مانیں پنجاب اگر دیش دے ہند اس ایماندار سیاسی پارٹی نال جڑنا چاہندے سی تاں جو لوکل دی سیوا کر سکن اصل 2014 وچ پروانت مانو ملے اپ اپ پارٹی دا اوہ منچ جس نے پنجاب نو بدلاو لے کے جانگ دی الگ چڑائی ਪਰਗੋਨ ਜੀ ਦੀ ਆਪਣੀ ਕਲਾਕਾਰੀ ਦੀ ਸ਼ੋਰਤ ਨੂੰ ਇੱਕ ਕੋਟ ਛੱਡੇ ਵਿੱਚ ਛੱਡ ਕੇ ਪੰਜਾਬ ਦੇ ਭਲੇ ਲਈ ਮਹਿਮੰਦ ਦੀ ਦੇ ਲੋਕੀਂ ਜੋੜੇ ਨਾਲ ਲੜਨ ਦਾ ਫੈਸਲਾ ਲਿਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 2014 ਵਿੱਚ ਸਖਰੂਪ ਤੋਂ ਟਿਕਟ ਦਿੱਤੇ ਉਸ ਵੇਲੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਕਮਿਸ਼ਨ ਤੇ ਨਹੀਂ ਮਿਸ਼ਨ ਤੇ ਆਇਆ ਵਿਸ਼ਾ ਪਟੇਕਰਨ ਵਿੱਚ ਚਤਨ ਜੌਹਰਿਆ ਨੇ ਵੀ ਪਖਵਾਂ ਤੋਂ ਨੰਗਾਸਾਟ ਤੇ ਤੋਲਕ ਵੱਧੋਤਰਾ ਦੇ ਪਿੰਡਾਂ ਵਿੱਚ ਦਰਸਤ ਮੋਰੇ ਪਰੰਪਰਾ ਦੇ ਇਸ ਦੀ ਸਭ ਤੋਂ ਪ੍ਰਤੀਬੰਧਾ ਲੋਕ ਸਭਾ ਵਿੱਚ ਚਤਨ ਜੌਹਰਿਆ ਲਈ ਲਗਾਤਾਰ ਇਸ ਵਾਰ ਇਹ ਪਰੰਪਰਾ ਨੇ ਸੰਸਦ ਦੇ ਪੰਜਾਬ ਦੇ ਹਰ ਵਰਗ ਦੇ ਲੋਕੀਂ ਜ਼ੋਰ ਸ਼ੋਰ ਨਾਲ ਚੁੱਕੇ ਅਤੇ ਕਿਸਾਨ ਮਾਰੂਦਨ ਕਾਲੇ ਕੰਮ ਦਾ ਵਿਰੋਧ ਵਿੱਚ ਇਕੱਲੋ ਹੀ ਬੱਬਰ ਸ਼ੇਰ ਵਾਂਗ ਨਾ ਹੋਏ यही वजह है कि आज भगवानवान पंजाब में हर कृषकी के दावे दे मन पसंद नहीं केजरीवाल के पंजाब की जनता भी भगवानवान पंजाब अगले मुख्यमंत्री को देखना चाहती है इस सबतों बड़ी मिसाल उस मेले सामने आई जब आम आदमी पार्टी के कौमी تنویر अरविंद केजरीवाल ने एक नंबर जारी कर पंजाब की जनता को पार्टी के मुख्यमंत्री चेहरे के रूप में दी ਦਸ ਲੱਖ ਤੋਂ ਵੱਧ ਲੋਕਾਂ ਨੇ ਭਗਵੰਤ ਮਾਨ ਦਾ ਨਾਮ ਲਿਆ ਅਸੀਂ ਸੀਐਮ ਕੈਜੀ ਵਾਲ ਦੀ ਭਗਵੰਤ ਮਾਨ ਜੀ ਨੂੰ ਕਰਦੇ ਹਾਂ ਸਾਡੇ ਹਿਸਾਬ ਨਾਲ ਭਗਵੰਤ ਮਾਨ ਨੂੰ ਮਿਲਣਾ ਚਾਹੀਦਾ ਅਸੀਂ ਚਿਹਰਾ ਸੀਓ ਲਈ ਪੰਜਾਬ ਦੇ ਮੁੱਖ ਮੰਤਰੀ ਚੋਲੇ ਵੱਜੋ ਭਗਵੰਤ ਮਾਨ ਦਾ ਨਾਮ ਆਵਾਜ਼ੀ ਪਾਰਟੀ ਐਲਾਨ ਚੁੱਕੀ ਹੈ ਕੇਜਰੀਵਾਲ ਦੇ ਸਹਾਰੇ ਪੰਜਾਬ ਇਸ ਸੁਪਨੇ ਨੂੰ ਪੂਰਾ ਕਰਨ ਲਈ ਮਹਾਰਾਜ ਦੀਪੂ ਮਿਕਾ ਨਿਵਾ ਰਹੇ ਨੇ बहुत बहुत शुक्रिया बहुत-बहुत शुक्रिया बहुत-बहुत शुक्रिया अब मैं मंच पे एक ऐसी शख्सियत को बुलाना चाहता हूं जिन्होंने हर औखे सौखे टाइम लाइफ के अप्स एंड डाउन्स में दुख की घड़ी में सुख की घड़ी में मान साहब का साथ दिया और मान साहब के साथ एक चट्टान की तरह खड़ी रही इन्हें मान साहब का सपोर्ट सिस्टम भी कहा जाता है जी हां मैं बात कर रहा हूं मान साहब की छोटी बहन मनप्रीत कौर जी की मैं मनप्रीत जी से गुजारिश करूंगा कि वो मंच पर आए और हम सबको और खास करके अपने बड़े भाई को दुआएं दें ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਜ਼ੀਐਮ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਰੇ ਮੀਡੀਆ ਕਰਮੀ ਸਭ ਤੋਂ ਪਹਿਲਾਂ ਫਤਿਹ ਦੀ ਸਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭਾਸ਼ਣ ਨਹੀਂ ਦੇਣਾ ਹੁੰਦਾ ਮੈਂ ਦੋ ਗੱਲਾਂ ਹੀ ਕਰਨੀਆਂ ਨੇ ਤੁਹਾਡੇ ਨਾਲ ਕਿਉਂਕਿ ਇੱਕ ਭੈਣ ਲਈ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੁੰਦਾ ਹੈ जदों ਦੇ ਪੇਕਿਆਂ ਵੱਲੋਂ ठंडिया ਹਵਾਵਾਂ ਆਉਂਦੀਆਂ जदों ਜਦੋਂ ਦੇ ਭਰਾ ਤਰਖੀਆਂ ਕਰਦੇ ਨੇ ਸੋ ਮੈਂ ਅੱਜ ਸਭ ਤੋਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਆਂ ਕਿ ਮੇਰੇ ਵੀਰ ਨੂੰ ਐਡੀ ਵੱਡੀ ਜ਼ਿੰਮੇਵਾਰੀ ਜਿਹੜੀ ਪਾਰਟੀ ਵੱਲੋਂ ਤੇ ਪੰਜਾਬ ਦੇ ਸਾਰੇ ਵਾਸੀਆਂ ਵੱਲੋਂ ਜੋ ਸੌਂਪੀ ਗਈ ਹੈ ਕਿ ਮੇਰੇ ਵੀਰ ਨੂੰ ਸਮਰੱਥ ਤੇ ਬੁੱਧੀ ਬਖਸ਼ੇ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾ ਸਕੀਏ ਕਿਉਂਕਿ ਅਸੀਂ ਆਮ ਘਰ ਚ ਜੰਮੇ ਆ ਉਥੇ ਹੀ ਪਲੇ ਆ ਦੁੱਖ ਵੀ ਦੇਖੇ ਸੁੱਖ ਵੀ ਦੇਖੇ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਨੂੰ ਪਤਾ ਹੈ ਬਾਈ ਜੀ ਨੇ ਪਹਿਲਾਂ ਵੀ ਆਪਣੇ 20 ਸਾਲ ਦੇ ਜਿਹੜੇ ਆਪਣੇ ਕਮੇਟੀ ਦੇ ਕੈਰੀਅਰ ਚ localian samasyawan nu hi apne style da jada banaya si par unan di ek tamanna si ke jehde eh hasa hai eh dilo hona chahinda hai sab de chehrian te jehda hasa ho dilo hove ta unan ne phir jadon rajneeti jaan da faisla liya halanki sade मैं खुद भी ਇਸ चीज ਲਈ ਡਰਦੇ ਸੀ ਕਿ ਆਪਾਂ ਨੇ ਇਸ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਤੁਹਾਨੂੰ ਪਤਾ ਹੀ ਹੈ ਇਹਨੂੰ ਕਿੰਨੀ ਗੰਧਲੀ ਹੋ ਚੁੱਕੀ ਹੈ ਕਿ ਇਹਦੇ ਵਿੱਚ ਜਾ ਕੇ ਆਪਾਂ ਨੇ ਕਿਤੇ ਕੋਈ ਗਲਤੀ ਨਾ ਕਰ ਲਈਏ ਪਰ ਬਾਈ ਜੀ ਕਹਿੰਦੇ ਸੀ ਕਹਿੰਦੇ ਮੈਂ ਹਾਸਾ ਉਦੋਂ ਹੀ ਆਉਂਦਾ ਇਦੇ ਲਈ ਆਪਾਂ ਨੂੰ ਇਦੇ ਚ ਆਉਣਾ ਹੀ ਪੈਣਾ ਰਾਜਨੀਤੀ ਚ ਮੈਂ ਪਟਿਆਲੇ ਦੇ ਇੱਕ ਛੋਟੇ ਜਿਹੇ ਸਕੂਲ ਚ ਪ੍ਰਾਈਵੇਟ ਸਕੂਲ ਚ ਨੌਕਰੀ ਕਰਦੀ ਆ ਤੇ ਸਾਡਾ ਸਕੂਲ ਅੱਧਾ ਕਿਲੋਮੀਟਰ ਮੋਤੀ ਮੈਲ ਦੇ ਨੇੜੇ ਪੈਂਦਾ ਤੇ ਪਿਛਲੇ 5 ਸਾਲਾਂ ਚ ਮੈਨੂੰ ਨਹੀਂ ਲੱਗਦਾ ਵੀ ਕਦੇ ਇੱਕ ਦਿਨ ਲੰਘਿਆ ਹੋਊਗਾ ਵੀ ਜਿੱਦੇ ਉੱਥੇ ਮੋਤੀ ਮੈਲ ਦੇ ਸਾਹਮਣੇ ਧਰਨਾ ਨਾ ਲੱਗਿਆ ਹੋਵੇ ਲੋਕਾਂ ਤੇ ਲਾਠੀ ਨਾ ਹੋਇਆ ਹੋਵੇ ਤੇ ਉਹ ਦੇਖ ਕੇ ਇੰਨਾ ਮਨ ਨੂੰ ਦੁੱਖ ਹੁੰਦਾ ਕਿ ਸਰਕਾਰਾਂ ਲੋਕ ਡੰਡੇ ਖਾਣ ਲਈ ਨਹੀਂ ਬਣਾਉਂਦੀਆਂ ਉੱਥੇ ਪੈਣਾ ਨਹੀਂ ਚੁੰਨੀਆਂ ਰੁਲਦੀਆਂ ਸੀ ਭਰਾਵਾਂ ਦੇ ਆ ਪੱਗਾਂ ਰੁਲਦੀਆਂ ਸੀ ਤੇ ਪਾਰਟੀ ਨੇ ਤੇ ਪੰਜਾਬ ਵਾਸੀਆਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੇਰੇ ਵੀਰ ਨੂੰ ਮੈਂ ਇੰਨੀ ਤੁਹਾਨੂੰ ਤਸੱਲੀ ਦਿੰਨੀ ਆ ਇੰਨਾ ਕਿ ਤੁਹਾਡੇ ਨਾਲ ਵਾਅਦਾ ਕਰਦੀ ਆ ਕਿ ਇਹ ਜਿਹੜੀ ਲੜਾਈ ਅੱਜ ਸ਼ੁਰੂ ਹੋਈ ਹੈ ਇਸ ਨੂੰ ਜਦੋਂ ਜੇ ਆਪਾਂ ਜਿੱਤਾਂਗੇ ਤਾਂ ਮੇਰਾ ਵੀਰ ਜਿਹੜਾ ਪਹਿਲਾਂ ਵੀ ਤੁਹਾਨੂੰ 20 ਸਾਲ ਤੁਹਾਡੇ ਚਿਹਰਿਆਂ ਤੇ ਮੁਸਕਾਨ ਲਿਆਉਂਦਾ ਰਿਹਾ ਹੈ ਉਹ ਅੱਗੇ ਵੀ ਰਾਜਨੀਤੀ 'ਚ ਪੰਜਾਬ ਦਾ ਜੇ ਮੁੱਖ ਮੰਤਰੀ ਤੁਸੀਂ ਬਣਾਉਨੇ ਹੋ ਤਾਂ ਇਹ ਤੁਹਾਡੇ ਚਿਹਰਿਆਂ ਤੇ ਜਿਹੜੀ ਮੁਸਕਾਨ ਹੈ ਤੁਹਾਡੀ ਹਰ ਵਰਗ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਨੌਜਵਾਨਾਂ ਦੇ ਹਰ ਵਰਗ ਦੇ ਚਿਹਰੇ ਤੇ ਮੁਸਕਾਨ ਜਿਹੜੀ ਇਹ ਲਿਆਊਗਾ ਕਿਉਂਕਿ ਇਹਨੂੰ ਪੰਜਾਬ ਨੂੰ ਜਿਹੜੀ रंगला पंजाब बनावण ਦਾ ਜਿਹੜਾ सुपना मेरे ਵੀਰ ਨੇ ਲਿਆ ਹੈ ਉਹਦੇ ਲਈ ਤੁਹਾਡੇ ਸਾਥ ਦੀ ਤੇ ਤੁਹਾਡੀਆਂ ਦੁਆਵਾਂ ਦੀ ਬਹੁਤ ਲੋੜ बहुत ਸਾਨੂੰ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਕ بڑا ਦਿਨ ਸਿਰਫ ਮਾਨ ਸਾਹਿਬ ਦੀ ਬહેਨ کے لیے نہیں بلکہ ان لاکھوں بہنوں کے لیے جو ਮਾਨ साहब की ਔਰ ਦੇਖ रही हैं अब मैं मंच पे उन्हें बुलाना चाहता हूं जिनके कदमों ਹਰ ਇਨਸਾਨ ਕੀ की दुनिया बसती है जिसका नाम है मां एक शायर ने बड़ा खूब फरमाया है कि रिश्ता कोई नहीं मां दे साख वर्गा रिश्ता कोई मादे साख वर्गा पुत्र पावे जमाने दा वली हो जावे है नहीं मादे पैर दी खाक वर्गा मैं मान साहब की माता जी हम सब की बेबे जी श्रीमती हरपाल कौर जी को दरख्वास्त करूंगा कि वो मंच पर आए हम सबको अपना आशीर्वाद दें मान साहब को अपने आशीर्वाद से नवाजे श्रीमती हरपाल कौर जी ਮੈਂ ਇੱਕ ਮਾਂ ਹੋ ਕੇ ਬਾਬੇ ਨਾਨਕ ਤੋਂ ਬੜੀ ਏ ਬਾਰ ਮੰਗਦੀ ਆ ਵੀ ਹੇ ਬਾਬਾ ਨਾਨਕਾ ਸਾਈ ਮੈਨੂੰ ਬੱਚਾ ਦਿੱਤਾ ਇਹ ਬੱਚੇ ਦੇ ਸ਼ੀਸ ਪਰਿਆ ਹੱਥ ਰੱਖੀ ਮੈਂ ਇੱਕ ਨਵਾਣੀ ਮਾਂ ਜਨਮਦੇਵ ਨਾਲੀ ਮਾਂ ਸੀ ਬਾਕੀ ਤਾਂ ਇਹਦੀਆਂ ਮਾਮਾ ਬਾਹਰ ਬੈਠੀਆਂ ਨੇ ਬਾਹਰ ਸੀਸਵਾ ਦੇ ਜਾਂਦੀਆਂ ਨੇ ਬਾਕੀ ਇਹੀ ਮੇਰੀ ਬੋਲਵਾਣੀਆਂ ਵੀ ਮੇਰੇ ਬੱਚੇ ਦੇ ਸਿਰ ਤੇ ਲੋਕੋ ਬਿਰੋ ਪੈਣੋ ਜਿਵੇਂ ਤੁਸੀਂ ਪਹਿਲਾਂ ਤੋਂ ਸਿਰ ਤੇ ਹੱਥ ਧਰਿਆ 30 ਸਾਲ ਪੁਰਾਣਾ ਉਹ ਹੱਥ ਹੁਣ ਵੀ ਤੁਹਾਨੂੰ ਧਰਨਾ ਪਊਗਾ ਜੇ ਅੱਜ ਉਹਦਾ ਡੈਡੀ ਹੁੰਦਾ ਅੱਜ ਉਹਨੂੰ ਇਹੋ आज दी मरजिया और मैं इना दी हे बापा एक बेहद भावुक लम्हा हर उस मां के लिए जो आज इस मंच की ओर देख रही है अब मैं अपने दोस्त अपने बड़े भाई को मंच पे बुलाना चाहूंगा वो शख्स जिन्होंने सतौज पिंड से संसद तक एक कामयाबी का सफर तय किया जिन्होंने हर मुद्दे को बड़ी बेबाकी से जनसभा से लेकर लोकसभा तक उठाया आज एक नई जिम्मेदारी के लिए तैयार एक नए विश्वास के लिए तैयार यह जहां भी जाते हैं वहां पंजाबी उम्र उम्र के इन्हें अपना प्यार देते हैं बुजुर्ग सर पे हाथ रखकर आशीर्वाद देते हैं बहनें दुआएं करती हैं नौजवान कंधे पे हाथ रख देखने आते हैं पंजाब दी आन बान ते शान साडा मान मेरा वड्डा वीर भगवंत मान प्रेजेंटिंग टू यू पंजाब्स नेक्स्ट चीफ मिनिस्टर भगवंत मान बहुत-बहुत धन्यवाद बहुत राघव जी आज इथे ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਇੱਕ ਐਂਟੀ ਕ腐ਪਸ਼ਨ ਅੰਦੋਲਨ ਦੇ ਵਿੱਚੋਂ ਇੱਕ ਪਾਰਟੀ ਜਿਹਨਾਂ ਨੇ ਬਣਾਈ ਦੇਸ਼ ਦੀ ਰਾਜਨੀਤੀ ਦੀ बदल ਤੇ ਦਿਸ਼ਾ ਬਦਲਨੀ। ਸ੍ਰੀ ਅਰਵਿੰਦ ਕੇਜਰੀਵਾਲ ਜੀ, ਐਲੋਪੀ ਸਾਹਿਬ ਹਰਪਾਲ ਜੀ ਮਾ ਜੀ, ਤਿਲਕਨਗਰ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇਗੇ। ਪੰਜਾਬ ਦੇ ਪੋਲੀਟੀਕਲ ਫੇਸ ਦੇ ਇਨਚਾਰਜ ਜਨੈਲ ਸਿੰਘ ਜੀ। अजिंदर नगर तो एमएलए पंजाब दे सैन चार्ज राघव जट जी आम आदमी पार्टी दे एमएलए साहिबान आम आदमी पार्टी दे बहुत सारे ओदा दर औदा वर्कर वॉलंटियर साहिबान मीडिया दे सारे साथी मेरे माता जी और मेरी छोटी बहन मनप्रीत सब तो पहला ता मैं सारे प्यार पैस ससिकापन ससिका नमस्कार नमस्ते वैगुरु जी का खालसा वैगुरु जी की फत आज पंजाब ले एक बहुत वड्डा दिन है जिस तरह सीएम साहब ने कह है बड़ी देर तो तोड्डे भी क्वेश्चन उठ रहे सी के कौन आगे आउगा कौन आगे आउगा मैं हमेशा ही कहता सी तो सिपाही हां मेरी ड्यूटी तो चाहे ਕੰਦਾ ਤੇ ਪੋਸਟਰ ਚਪਕਾਉਣ ਦੀ ਲਾਤੀ ਜਾਵੇ ਮੈਂ ਪੋਸਟਰ ਚਪਕਾ ਦੂੰਗਾ ਪਰ ਬਸ਼ਰਤੇ कि ਮੇਰਾ ਪੰਜਾਬ ਠੀਕ ਕਰ ਦੋ ਮੇਰੀ ਡਿਊਟੀ ਲੁਧਿਆਣੇ ਦੇ ਕਿਤੇ ਚੌਂਕ 'ਚ ਖੜ ਕੇ ਝਾੜੂ ਨੂੰ ਲਹਿਰਾਉਣ ਦੀ ਸਾਰਾ ਦਿਨ ਲਾਤੀ ਜਾਵੇ ਮੈਂ ਉਹ ਝਾੜੂ ਲਹਿਰਾ ਦੂੰਗਾ ਬਸ਼ਰਤੇ ਕਿ ਮੇਰਾ ਪੰਜਾਬ ਠੀਕ ਕਰ ਦੋ ਜਦੋਂ ਮੈਂ ਕਾਮੇਡੀਅਨ ਸੀ ਮੈਂ ਲੋਕਾਂ लोग ਮੇਰਾ ਚਿਹਰਾ ਦੇਖ ਕੇ ਹੱਸ ਪੈਂਦੇ ਸੀ ਪਹਿਲੀ ਜ਼ਿੰਦਗੀ ਚ ਅੱਡਾ मैं सोचा ਮੈਂ ਸੋਚਿਆ ਨਹੀਂ ਸੀ ਹੁਣ ਬਿਲਕੁਲ ਰਿਵਰਸ ਹੋ ਗਿਆ ਹੁਣ ਮੈਂ ਜਦੋਂ मीटिंग ਜਨ लोग ਚ ਜਾ ਕਿਤੇ ਮੀਟਿੰਗ ਚ लग ਲੋਕੀ ਮੇਰਾ ਚਿਹਰਾ ਦੇਖ ਕੇ ਰੋਣ ਲੱਗ ਜਾਂਦੇ ਨੇ ਕਿ ਸਾਨੂੰ ਬਚਾ ਲਓ ਜੀ ਅਸੀਂ ਫੱਡੇ ਗਏ ਜੀ ਸਾਡੇ ਬੱਚੇ ਗਲਤ ਸੰਗਤ ਚ ਪੈ ਗਏ ਸਿਵਿਆਂ ਦੀ ਅੱਗ ਜਿਹੜੀ ਹੈ ਉਹਦੀ ਲਾਟਾਂ ਉੱਚੀਆਂ ਹੋਈ ਜਾਂਦੀਆਂ ਨੇ ਚੁੱਲ੍ਹੇ ਬਾਰੇ ਮੁਲਕਾਂ ਨੂੰ ਪਾਚ ਰਹੇ ਆ ਸਾਨੂੰ ਬਚਾ ਲਓ ਜੀ ਮੈਂ ਅਕਸਰ ਹੀ ਕਹਿੰਦਾ ਸੀ ਬਚਾਉਣ ਵਾਲਾ ਪਰਮਾਤਮਾ ਹੈ ਜਬ ਬਚਾਉਣ ਵਾਲੇ ਤੁਸੀਂ ਹੋ ਪਬਲਿਕ ਲੋਕ ਅਸੀਂ ਤਾਂ ਜ਼ਰੀਆ ਬਣ ਸਕਦੇ ਆ ਬਸ ਅਬਦੁਲ ਕਲਾਮ ਜੀ ਨੇ ਕਿਹਾ ਸੀ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਟਿਫਨ ਫੜਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੀ ਖੇਤੀ ਨੂੰ ਲਾਹੇਬੰਦ ਧੰਦਾ ਬਣਾਉਣ ਦਾ ਜਿਨ੍ਹਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰੂੰ ਉਹਨਾਂ ਨੂੰ ਨੌਕਰੀਆਂ ਦਿਵਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਸਾਰੀ ਆਮ ਆਦਮੀ ਪਾਰਟੀ ਨੂੰ ਇਹ ਟੀਮ ਵਰਕ ਹੈ ਬਹੁਤ ਵੱਡੀ ਜ਼ਿੰਮੇਵਾਰੀ ਅੱਜ ने ਤੇ ਪਾਰਟੀ ਨੇ ਦਿੱਤੀ ਹੈ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਪਲੱਸ ਜਿਹੜਾ ਲੱਖਾਂ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੋ ਮੇਰੀ ਡਬਲ ਜ਼ਿੰਮੇਵਾਰੀ ਬਣ ਗਈ ਤੇ ਮੈਂ ਡਬਲ ਹੌਸਲੇ ਨਾਲ ਕੰਮ ਕਰੂੰਗਾ ਜਿੱਥੇ ਵੀ ਪੰਜਾਬ ਵਾਸਤੇ ਲੋੜ ਹੋਈ ਪਹਿਲੇ ਇਸ ਤਾਂ ਪਹਿਲੀ ਦਿਨ ਰਾਤ ਇਸੇ ਕੰਮ ਤੇ ਲੱਗੇ ਹੋਏ ਆ ਜੇ ਸੱਤਾ ਦਾ ਜੇ ਹਰੇ ਰੰਗ ਦਾ ਪੈਨ ਪੰਜਾਬ ਨੂੰ ਸੁਧਾਰਨ ਵਾਲਾ ਲੋਕਾਂ ਦੀਆਂ ਜ਼ਿੰਦਗੀਆਂ 'ਚ ਫਰਕ ਲਿਆਉਣ ਵਾਲਾ ਉਹਨਾਂ ਦਾ ਜੀਵਨ ਪੱਧਰ ਉੱਤਰਾ ਚੱਕਣ ਵਾਲਾ ਜੇ ਪੈਨ ਸਾਡੇ ਹੱਥ 'ਚ ਆਇਆ ਤਾਂ ਮੈਂ ਤੁਹਾਨੂੰ ਯਕੀਨ ਦਵਾਉਂਦਾ ਅੱਜ ਕਰੋੜਾਂ ਲੋਕ ਦੇਖ ਲੋੜਵੰਦਾਂ ਦੇ ਹੱਕ 'ਚ ਚੱਲੂਗਾ ਗਰੀਬਾਂ ਦੇ ਹੱਕ 'ਚ ਚੱਲੂਗਾ ਉਹ ਕਿਸੇ ਚੇਲੇ ਚਪਟਿਆਂ च ਜਾਂ ਚਮਚਿਆਂ ਦੇ ਹੱਕ 'ਚ ਨਹੀਂ ਚੱਲੂਗਾ ਉਹ ਲੋਕਾਂ ਦੇ ਹੱਕ 'ਚ ਚੱਲੂਗਾ ਬਾਕੀ ਹੌਸਲੇ ਨਹੀਂ ਹਾਰਨੇ ਜੰਗ ਜਿੱਤ ਲੈਣੀ ਆਪਾਂ ਉਹਦੇ ਵਾਸਤੇ ਮਿਹਨਤ ਕਰਨੀ ਪਊ ਅਜੇ ਜਿੰਨਾ ਚਿਰ ਰੀਵਨ 'ਚ ਨਹੀਂ ਵੱਜਦੇ ਪਿੱਛੇ ਮੁੜ ਕੇ ਕਿਪਾ ਸਰਕਾਰ ਬਣਾਈਏ ਉਸ ਤੋਂ ਬਾਅਦ ਨਿਰਾਸ਼ ਨਹੀਂ ਹੋਣਾ ਕਿ ਕੀ ਕਰੀਏ ਐ ਹੋ ਗਿਆ ਹੋ ਗਿਆ ਕੁਝ ਨਹੀਂ ਹੁੰਦਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਪੈਰਾਂ ਸਿਰ ਖੜਾ ਹੋਣਾ ਜਾਣਦਾ ਸੁਰਜੀਤ ਪਾਤਰ ਜੀ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੁਸੀਂ ਜ਼ਮੀਨ ਰੱਖਿਓ ਫੁੱਲਾਂ ਚੋਕੀ ਕੱਲ ਮੈਂ ਲੱਭਾਂਗੇ ਇਸੇ ਪੰਜਾਬ ਦੀ ਧਰਤੀ ਤੇ ਭੰਗੜੇ ਪੈਂਦੇ ਦਿਖਾਵਾਂਗੇ ਤੁਹਾਨੂੰ ਇਸੇ ਪੰਜਾਬ ਦੀ ਧਰਤੀ ਤੇ ਗਿੱਧੇ ਪੈਣਗੇ ਇਸੇ ਪੰਜਾਬ ਦੀ ਧਰਤੀ ਤੇ ਲੋਕ ਖੁਸ਼ ਹੋਣਗੇ ਜਿੱਥੇ ਹੁਣ ਧਰਨੇ ਨੇ ਟੈਂਕੀਆਂ ਭਰੀਆਂ ਪਈਆਂ ਨੇ ਟਾਵਰ ਭਰੇ ਪਏ ਨੇ ਲੋਕ ਛਾਲਾਂ ਮਾਰੀ ਜਾਂਦੇ ਜਿਹੜੇ ਨਹਿਰਾਂ ਦੇ ਵਿੱਚ ਆਪਣਾ ਬੇਰੋਜ਼ਗਾਰੀ ਤੋਂ ਤੰਗ ਆ ਕੇ ਅਸੀਂ ਬਾਹਰਲੇ ਮੁਲਕ ਦੇ ਵਿੱਚ ਜਿਹੜੇ ਜਹਾਜ਼ ਜਾ ਰਹੇ ਨੇ ਆਈਲੈਂਡਸ ਕਰਕੇ ਭੱਜ ਰਹੇ ਜਿਹੜਾ ਸਾਡਾ ਜੂਤ ਉਹਨਾਂ भी ਵੀ ਰੋਕਾਂਗੇ ਕਿਉਂਕਿ ਉਹਨਾਂ ਨੂੰ ਜੇ ਉਹਨਾਂ ਦੀ ਡਿਗਰੀ मिल ਇੱਥੇ ਨੌਕਰੀ ਮਿਲ ਜੇ ਕਿਹਦਾ ਦਿਲ ਕਰਦਾ ਸੱਤ ਬਗਾਨੇ ਸੱਤ ਮੁਲਕਾਂ ਦੇ ਵਿੱਚ ਜਿਹੜਾ ਜਾ ਕੇ ਉੱਥੇ ਠੱਕੇ ਖਾਣ ਦਾ ਸੋ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਲੰਡਨ ਕੈਲੀਫੋਰਨੀਆ ਪੈਰਿਸ ਦੇ ਸੁਪਨੇ ਅਸੀਂ ਬਹੁਤ ਦੇਖ ਚੁੱਕੇ ਆ ਸਾਨੂੰ ਸਾਡਾ ਪੰਜਾਬ ਮੋੜ ਪੰਜਾਬ ਨੂੰ ਖੁਸ਼ਹਾਲ ਕਰ ਲਿਆ ਠੀਕ ਹੈ ਨਾ ਉਹ ਨੈਲਸਨ ਮੰਡੇਲਾ ਜੀ ਦਾ ਕੋਟ ਹੈ ਕਿ ਜੇ ਜਦੋਂ ਕੌਮ ਨੇ ਕੋਈ ਖੁਸ਼ੀ ਮਨਾਉਣੀ ਹੋਵੇ ਤਾਂ ਆਪ ਪਿੱਛੇ ਹੋ ਜੋ ਕੌਮ ਨੂੰ ਅੱਗੇ ਲਾਓ ਨੱਚ ਲੈਣ ਦਿਓ ਲੈਟ कौम ਇੰਜੋਏ कोई ਜਦੋਂ दे। बैजे कोई दुख हो ਪੈ तो आप ਦੁੱਖ लगो ਜੇ ਤਾਂ ਆਪ ਮੂਰੇ ਲੱਗੋ ਤੇ ਇਹਨਾਂ ਨੂੰ ਕਹੋ ਆਓ ਆਪਾਂ ਇਸ ਮੁਸੀਬਤ ਦਾ ਰਲ ਕੇ ਸਾਹਮਣਾ ਕਰਦੇ ਆਂ ਇਕੱਠੇ ਮਿਲ ਕੇ ਮੋੜੇ ਨਾ ਮੋੜਾ ਲਾ ਦੁਬਾਰੇ ਪ੍ਰੋਫੈਸਰ ਮੋਨ ਸਿੰਘ जी ਦਾ पंजाब होगा ਜਿਨ੍ਹਾਂ ਨੇ ਲਿਖਿਆ ਸੀ ਭਾਰਤ ਹੈ ਬਾੰਗਮੁੰਦਰੀ ਵਿੱਚ ਨਗ ਪੰਜਾਬ ਦਾ ਸੋ ਨਗ ਜਿਹੜਾ ਹੈ ਉਹਦੇ ਬਿਨਾ ਮੁੰਦਰੀ ਚੱਜਦੀ ਨਹੀਂ ਆਪਾਂ ਪੰਜਾਬ ਨੂੰ ਦੁਬਾਰਾ ਨਗ ਬਣਾ ਕੇ ਭਾਰਤ ਦੀ ਮੁੰਦਰੀ ਦੇ ਵਿੱਚ ਫਿੱਟ ਕਰਨਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਮੇਰੇ ਲਈ ਦੁਆਵਾਂ ਕਰਨ ਲਈ ਮੇਰੇ ਲਈ ਅਰਦਾਸਾ ਆਪ सभी का जिंदाबाद आप सभी का, का दिलो धन्यवाद बहुत-बहुत शुक्रिया कि आज आप सब इस कार्यक्रम में आए अब एक नए पंजाब ਕੀ एक खुशहाल पंजाब की एक रंगले पंजाब की जो नींव आज हम सब ने मिलकर यहां रखी है परमात्मा मेहर करे कि हम अपने मिशन में सक्सेसफुल होएं सफल हुए। बहुत -बहुत